ਨੂੰ ਨਾ ਕਿਸਾਨ ਤੇ ਮਜ਼ਦੂਰ ਲੋਕਾਂ ਦੀ ਹੈ ਜੋ ਆਪਣੇ ਹੱਕਾਂ ਦੇ ਲਈ ਕਿੱਲੇ ਵਿੱਚ ਬੈਠੇ ਸੰਘਰਸ਼ ਕਰ ਰਹੇ ਹੈ ਕ੍ਰਿਸ਼ਨਪੁਰ ਦਾ ਵਾਲੀ ਦੀਆਂ ਲਿਖੀਆਂ ਲੈਣਾ ਉਹ ਦਸੀ ਖਾ ਈ ਤੀਆਂ ਪਾਉਣੀਆਂ ਮੁੱਢ खून ਸਾਡੇ ਖੂਨ हत्त मेरा सानिया चंग लू चितकै मुड़नाए बाबा पांदा सिंह वहातर देह असि हाथ ਮੇਰ ਦਾਦਾ ਕੈ ਗੰਗਰੂ ਚਿਤ ਕੈ ਮੁਰਨਾ ਏ ਰੱਖੀ ਹੱਥ ਮੇਰ ਦਾ ਸਾਇਆ ਚੰਗਰੂ ਚਿਤ ਕੈ ਮੁਰਨਾ ਏ ਜੁਗਤ ਕਸਾਨਾ ਦੀ ਤੂੰ ਕਿਉ ਹੱਤ ਬਣਾ ਲਿਆ ਨੇ ਹੁਣ ਜਾਲਮ ਸਰਕਾਰੇ ਇੱਕ ਰੂਪ ਬਣਾ ਲਿਆ ਨੇ ਹੱਥ ਸੱਚਲੀ ਕ੍ਰਿਸ਼ਨਾ ਚੱਠਿਆਂ ਹੋ ਕੇ ਤੁਰਨਾ ਆਏ ਰੱਖੀ ਹੱਥ ਮੇੜਦਾ ਦਾ ਦੰਗਰੂ ਚਿੱਤ ਕਹਿ ਮੁੜਨਾ ਆਏ ਰੱਖੀ ਹੱਥ